ਸਤ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਮੇਜ਼ਬਾਨ ਮਹੰਮਦ ਰਫੀਦ ਹੁਸੈਨ ਤੇ ਅੱਜ ਅਸੀਂ ਵੀਡੀਓ ਕਰਨ ਚੱਲੇ ਹਾਂ ਕੁ ਸਬਜ਼ੀ ਆ ਲੈਤੇ ਜਿਹੜਾ ਆ ਆ ਭਾਈ ਸਿੱਧਾ ਮਿਰਚਾਂ ਆ ਅਦਰਕ ਉਦੋਂ ਕਬੈਨ ਉਹ ਯਤਨ ਤੂੰ ਤੀਫਾ ਬੈਂਚਨਾਂ ਵਾਲਾ ਗੱਲ ਮੁੱਕ ਤਾਂ ਬੈਂਚਨ ਆ ਮੈਂ ਬੈਂਚਨ ਨਹੀਂ ਆ ਐਂਕਰ ਆ ਐਂਕਰ ਹੈ ਚੈਨਲ ਤੋਂ ਐ ਜਿਹੜੇ ਆਪਣੇ ਹੱਥਾਂ ਨਾਲ ਤੋੜੇ ਆ ਨਾਮੇਗਾ ਵੀ ਆਇਆ ਦੇ ਲਸਣ 8000 ਰੁਪਏ ਕਿਲੋਈ ਇਹ ਹਮੇ ਕਿਤੋ ਆਇਆ ਦੇ ਫਾਮਸ ਚਲੇਦੇ ਆਪਾਂ ਇਹਨਾਂ ਚ ਸਭ ਤੇ ਛੁਲਕੀ ਇਹਨਾਂ ਸਾਰਿਆਂ ਦੇ ਵਿੱਚੋਂ ਨਾ ਸਸਤੀ ਚੀਜ਼ ਕੀ ਆ ਸਾਰਿਆਂ ਨਾਲ ਇਹਨਾਂ ਮੈਂ ਅੱਗੇ ਦੱਸਿਆ ਛੁਲਕੀ ਆ ਇਹਨਾਂ ਤੋਂ ਇਲਾਵਾ ਇਹਨਾਂ ਲਾਵਾ ਛਾਪਰ ਕਿੰਨੇ ਦਾ ਸਾਰਿਆਂ 200 ਰੁਪਇਆ ਹੈ। ਸੇਹੋਂ ਨਿੱਕੇ ਤੋਂ ਆਉਂ। ਪਾਈ ਜਨ ਆ ਵੇਖ ਇਹ ਅਸੀਂ ਪਤਾ ਕਿਥੋਂ ਲੈ ਜਦੇ ਦबई ਚੋਂ ਨਾ ਦबई ਚੋਂ ਵੱਲ ਹਬੀਬੀ ਕੋਲੋਂ ਲੈ ਜਦੇ। ਕੀ? ਮੈਂ ਖਾ ਕੇ ਜਰਾ ਗੱਬੀ ਬਸ਼ ਹੋ ਜਾਇਆ ਇੱਕ ਰੁਪਇਆ ਦੇਣਾ। ਇਹ ਉਹ ਚੀਨਾ ਐਦਾਂ ਕਮਾਈਦੇ ਆ ਪਰ ਮੰਜੇ ਦਾ ਛੇਲੇ ਚੰਦਾਸ ਨੇ ਕਿਦੋਂ ਉਹਦੇ ਪਿਆਜ਼ਾ ਦਾ ਰੇਟ ਪਤਾ ਚੱਲ ਗਿਆ ਸੀ ਗੰਡੇਆਂ ਦਾ ਨੀਂਬੂ ਕੀ ਆ ਸੈਟਲਾਈਟ ਨਾਲ ਨਹੀਂ ਵੀ ਕਰਦਾ ਹੁਣ ਪਰ ਉਹ ਪਹਿਲੇ ਗੰਡੇ ਵੇਚਦਾ ਸੀ ਮੇਰੇ ਨਾਲ ਉਠੀ ਨਾ ਧੀਲੀ ਦਰਦਾਂ ਕਾ ਮੇਰ ਕੋ ਪੂਰੇ ਜਿਕੇ ਨਾ ਨਾ ਲੈ ਮੈਂ ਵੀ ਨਾ ਬਾਹੂ ਬਲੀ ਵਰ ਕੋ ਕਸਮ ਖਾਦੀ ਮੇਰਾ ਚਰਨਾਮੀ ਬਾਹੂ ਬਲੀ ਬਾਕੀ ਤੇ ਕੀ ਮੇਰੇ ਟੱਡੂ ਨਿਕਲਦੀ ਹੈ ਮੈਂ ਅੱਜ ਇਹਨਾਂ ਅਗਲੀ ਵੀਡੀਓ ਚ ਮਿਲਾਂਗੇ ਤਾਂ ਮੈਨੂੰ ਲੱਗਦਾ ਕੋਈ ਤਾਂ ਤੱਕ ਇਹਦੇ ਬਿਲਕੁਲ ਵੀ ਫਸਾਪ ਹੋਵੇ ਕਿਉਂਕਿ ਦੁਬਈ ਕਿਉਂ ਸਭੀ ਮੰਗਾਉਂਦਾ ਵਾ 100 ਡਰੰਪ ਦੇ ਫਾਰਮ ਹਾਊਸੇ ਦੇ ਜਾਨ ਤੁਸੀਂ ਵੀ ਕਰ ਦਿਓ ਕੈਮਰਾਮੈਨ ਵਸੀ ਅਬਾਸ ਦੇ ਨਾਲ ਮੁਹੰਮਦ ਫਿਦਾ ਹਸਨ